ਆ ਵੀਰੋ ਰਾਜੇ ਜੀ ਨਦੀਪ देर ਤੋਂ ਸਾਡੇ ਨਾਲ ਇਸ ਮੋਰਚੇ ਕੰਧੂ ਨਾਲ ਕੰਦਾ ਮਲਾ ਕੇ ਜਿਹੜਾ ਤੁਰਦੇ ਪਏ ਆ ਹੁਣ ਮੈਂ ਬੇਨਤੀ ਕਰੂੰਗਾ ਕਿ ਲੱਗਾ ਸੁਹਾਣਾ ਜੀ ਸਾਡੇ ਵਿੱਚ ਪਹੁੰਚੁਕੇ ਆ ਤੇ ਹੁਣ ਇਸ ਮੋਰਚੇ ਬਾਰੇ ਇਸ ਬਾਰੇ ਆਪਣੇ ਵਿਚਾਰ ਰੱਖੋ ਲੱਗਾ ਬਾਈ ਕਹੀਂ ਯਾਰ ਲੱਖੇ ਵੀਰੋ ਤੇਰਾ ਸਭ ਤੋਂ ਪਹਿਲਾਂ ਤੇਰਾ ਜੀਰਾਂ ਦਾ ਤੇਰਾ ਵੀਰੋ ਤੇਰਾ ਮੋਬਾਈਲ ਘਵਾ ਦੇ ਗਾ ਵੀ ਬਾਈ ਦਾ ਦੇ ਦਿਓ ਮੋਬਾਈਲ ਖਾ ਤਾਂ ਬਾਈ ਦੇ ਜਿੰਨਾ ਜਿਹੜਾ ਆਪਾਂ ਬੋਲਣਾ ਮੇਰਾ ਸਾਰੇ ਸ਼ਾਂਤ ਰਹੋ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖੋ ਮੈਚ मैं ਗੱਲ ਕਹਿਣੀ ਚਾਹੁੰਦਾ ਕਿ आप ਜਿਹੜੀ ਇੱਥੋਂ ਦੀ ਇੱਕ ਐਕਸ਼ਨ ਕਮੇਟੀ ਬਣੀ ਹੋਈ ਆ ਸਾਰਿਆਂ ਦੇ ਸਹਿਯੋਗੀ ਆ ਉਹਨਾਂ ਨੇ ਸ਼ੁਰੂਆਤ ਕੀਤੀ ਐ ਕੱਲ ਵੀ ਸਾਡੀ ਘਟੋ ਘਟ ਦੋ ਘੰਟੇ ਗੱਲ ਹੋਈ ਜਿਹਦੇ ਵਿੱਚ 20 ਪਛੀ ਮਿੰਟ ਮੱਤੇਵਾੜਾ ਜੰਗਲ ਤੇ ਗੱਲ ਹੋਈ ਐ ਭਾਤਮਾਨ ਦੇ ਨਾਲ ਅਸੀਂ ਇੱਥੋਂ ਤੱਕ ਵੀ ਕਹਿ ਤੂੰ ਉਹੀ ਲੋਕਪਰ ਜਿਹੜੇ ਮੱਤੇਵਾੜਾ ਜੰਗਲ ਦਾ ਵਿਰੋਧ ਕਹਿ ਰਹੇ ਹੋ ਕਿ ਉੱਥੇ ਹੀ ਟੈਕਸਟਾਈਲ ਪਾਰਕ ਬਣਾ ਰਹੇ ਹੋ ਇਹ ਦੋਗਲੀ ਨੀਤੀ ਕਿਉਂ ਸੋਣ ਨਾਲ ਜਿਹੜਾ ਕੋ ਜਵਾਬ ਦਿੰਦਾ ਉਹ ਅਸੀਂ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਅਸੀਂ ਨੂੰ ਚਾਹੁੰਦੇ ਕਿ ਜਿਹੜੇ ਬੰਦੇ ਨੇ ਲਗਾਤਾਰ ਇੱਥੇ ਮਿਹਨਤ ਕੀਤੀ ਕੱਲ ਨੂੰ ਉਹਨਾਂ ਦੀ ਮੀਟਿੰਗਾਂ ਪੰਜਾਬ ਕਿ ਕੱਲ ਜਿਹੜੀਆਂ ਪਮਾਨਤਰੇ ਨਾਲ ਗੱਲਾਂ ਹੋਈਆਂ ਭਾਈ ਮਪੋਲ ਬੈਠਾ ਨਾਲ ਸਾਡੇ 8-10 ਬੰਦੇ ਹੋਰ ਸੀ ਸਾਰੇ ਮਸਲਿਆਂ ਤੇ ਗੱਲ ਹੋਈ ਐ ਚਾਹੇ ਉਹ ਜਿਵੇਂ ਘਰਾ ਸਾਹਿਬ ਨੇ ਗੱਲ ਕੀਤੀ ਕਿ 780 ਕਰੋੜ ਰੁਪਇਆ ਰੱਖ ਲਿਆ ਨਹਿਰਾਂ ਦੇ ਵਿੱਚ ਇਹਦਾ ਭੂਮੀ ਜਾਵ ਲਫਾਫਾ ਪਾਉਣਾ रास्ता ਨਹਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਇਹ ਵੀ ਗੱਲਾਂ ਹੋਈਆਂ ਵੀ ਤੁਸੀਂ ਇੱਕ ਪਾਸੇ 25 ਕਰੋੜ ਰੁਪਇਆ ਰੱਖਿਆ ਖੇਡਾਂ ਲਈ ਤੇ 800 ਕਰੋੜ ਰੁਪਇਆ ਪੰਜਾਬ ਦਾ ਪਾਣੀ ਬਰਬਾਦ ਕਰਨ ਦੇ ਰਾਸਤਾਂ ਨੂੰ ਦੇਣ ਲਈ ਉਹ ਬਾਈ ਬਲੇ ਬਾਈ ਬਾਈ ਬਾਈ ਜੀ ਆਪ ਗਾਓ ਤੁਸੀਂ 800 ਕਰੋੜ ਰੁਪਇਆ ਕੱਦ ਲਈ ਰੱਖ ਲਿਆ ਜਿਵੇਂ ਖੰਨਾ ਸਾਹਿਬ ਨੇ ਇੱਕ ਹੋਰ ਗੱਲ ਕੀਤੀ ਕਿ ਪਰ ਉਹ ਸਾਡੀਆਂ ਨੌਕਰੀਆਂ ਮੈਂ ਗੱਲ ਵੀ ਰੱਖੀ ਸੀ ਕਿ ਸਾਡੇ ਕੋਲੇ ਵੀ 26000 ਨੌਕਰੀ ਦੀ ਗੱਲ ਕਰ ਰਹੇ ਹਾਂ 15000 ਨੌਕਰੀ ਹਿਮਾਚਲ ਯੂਪੀ ਤੇ ਹਾਲੇ ਲੈ ਜਾਣਗੇ ਉਹ ਨੀਤੀਆਂ ਨੂੰ ਕਿਹਾ ਕਿ ਡੋਮਿਕਾਈਲ ਲੈ ਕੇ ਆਓ ਡੋਨਾ ਫਾਇਰ ਜੋ ਹਿਮਾਚਲ ਜਾਂ ਗੇਰਦੇ ਆਨੇ ਇਕੱਠੇ ਹੋ ਕੇ ਜੂਪੀ ਬਿਹਾਰ ਦੇ ਪੁੰਦੇ ਆਪਾਂ ਨੇ ਪੰਦਿਆਂ ਨੂੰ ਘੇਰ ਲਾ ਕੇ ਥੱਪੜ ਮਾਰ ਲਾ ਕੇ ਬਿਲਕੁਲ ਹੀ ਨੌਰ ਤੇ ਇੱਥੋਂ ਤੱਕ ਪਹੁੰਚ ਗਈ ਆ ਆਟੜਾ ਦੀ 18:00 ਲੱਗਦਾ ਨਹੀਂ ਪੰਜਾਬ 'ਚ ਫਿਰਦੇ ਆ ਰਾਮਾ ਰਫੈਂਡਰੀਪਲ ਚਲੇ ਜਾਓ ਬੰਦੇ ਲੱਗਦਾ ਨਹੀਂ ਪੰਜਾਬ 'ਚ ਫਿਰਦੇ ਲੱਗਦਾ ਬਿਹਾਰ 'ਚ ਫਿਰਦੇ ਆ ਬਿਲਕੁਲ ਆਪਾਂ ਘਟ ਘਟ ਰਹੇ 15 ਸਾਲ ਦੀਆਂ ਬੱਚੀਆਂ ਨੇ ਜਵਾਨੀ 15 ਸਾਲ ਨજર ਨਹੀਂ ਆਉਣੀ ਜਾਂ ਬਾਹਰ ਜਾਂ ਚੱਟੇ ਦਾ ਮਰ ਜਾਣੀਏ ਤੇ ਪਾਣੀ ਵੀ 15 ਸਾਲ ਦਾ ਦੋਨੇ ਚੀਜ਼ਾਂ ਸਾਲ ਦੀ ਹੋਣ ਲਈ ਖਤਰਾ ਖੜਾ ਹੋ ਗਿਆ ਇਹਨਾਂ ਦੇ ਲਈ ਇਹਦੇ ਲਈ ਅਸੀਂ ਸੋਚਣਾ ਕਿ ਅਸੀਂ ਕਿੰਨੇ ਲੜਨਾ ਦੇਖੋ ਇੱਕਦਾ ਗੱਲ ਸਾਫ਼ ਹੈ ਕਿ ਜਿਹੜੇ ਬੰਦੇ ਕੁਰਸੀਆਂ ਤੱਕ ਬਾਗ ਜਾਂਦੇ ਉਹ ਫਿਰ ਮੁੜ ਕੇ ਪੰਜਾਬ ਨੂੰ ਭੁੱਲ ਜਾਂਦੇ ਆ ਇੱਥੇ ਵੀ ਬੈਠੇ ਹੈ ਕਾਂਗਰਸੀ ਵੀ ਬੈਠੇ ਨੇ ਕੱਲ ਇੱਥੇ ਬੈਠੇ ਹੈ ਨਾ ਮੈਂ ਨਾਲ ਆਪ ਕਰਨਾ ਚਾਹੁੰਦਾ ਸਪਾਸੇ ਖੜਾ ਬੈਠਿਆ ਪਿੱਛੇ ਪਰਗਤ ਸਿੰਘ ਬੈਠੇ ਆ ਔਰ ਦੋ ਬੰਦੇ ਐਸੇ ਬੰਦੇ ਨੇ ਯੂਪੀਏ ਦਾ ਮੁੱਦਾ ਹੋਵੇ ਨਾ ਨਜਾਇਜ਼ ਸਾਡੇ ਮੁਕੱਦਮੇ ਦੇਸ ਧੋਹੀ ਦੇ ਲਾ ਲਾ ਕੇ ਸਾਨੂੰ ਜਿੰਨਾ ਸਿੱਟਿਆ ਗਿਆ ਇਹ ਦੋ ਬੰਦੇ ਬੋਲ ਰਿਹਾ ਉਹ ਸਰਕਾਰ ਚ ਰਹਿ ਕੇ ਵੀ ਰਾਜਾ ਬੜੰਗਾ ਖੜੀ ਹਾਲ ਕੰਮ ਦੀ ਲਾਈ ਆ ਕਹਿੰਦਾ ਮੇਰੀ ਮਾਂ ਹੈ ਇਹ ਉਹੀ ਇੰਦਰਾ ਜਿਹੜੀ 82 ਦੇ ਵਿੱਚ ਪੂਰੀ ਟੱਕ ਲਾ ਗਈ ਸੀ ਜਿਹਨੂੰ ਫਿਰਦੇ ਇਹ ਕਹਿੰਦਾ ਬੈਂਤਾ ਬੁੱਤ ਦਾ ਪਿਆਵਾ ਉਹੀ ਬੈਂਤਾ ਜਿਹਨੇ ਸਾਡੀ ਜਿਵਾਨੀ ਨੂੰ ਕੋ ਮਾਰਿਆ ਅੱਜ ਕਿਹੜੇ ਮੂੰਹ ਨਾਲ ਮੱਤੇ ਵਾਲੇ ਨੂੰ ਬਚਾਉਂਦੇ ਆ सवाल ਲੋ ਕਾਂਦੀਦਲ ਦਾ मंत्री ਬੋਲ ਕੇ गया ਨਾ ਸਵਾਲ ਪੁੱਛ ਲੋ ਜਾਂਦੇ ਹੋਇਆ ਨੂੰ ਕਿ ਤੁਸੀਂ ਥੋੜੀ ਕੈਸਾ ਰਾਜ ਰਹੇਗੀ ਸਰਕਾਰ ਰਹੇਗੀ ਪੰਜਾਬ ਦੇ ਵਿੱਚ ਆ ਪਿਛਲੇ ਪਿਛਲੇ 30 40 ਸਾਲ ਤੋਂ ਲੁਧਿਆਣੇ ਦਾ ਨਸ਼ਟੀਆਂ ਦਾ ਪਾਣੀ ਸਤਲ ਵਿੱਚ ਪਾਇਆ ਗਿਆ ਕਦੇ ਯਾਦ ਹੀ ਨਹੀਂ ਆਇਆ ਅੱਜ ਦਰਿਆ ਵੀ ਯਾਦ ਆਗੇ ਆ ਚੰਗਾ ਵੀ ਯਾਦ ਆਗੇ ਅਸਲ ਜੜ ਫੜੋ ਬਾਈ ਜੜ ਮਸਲੇ ਦੀ ਆਪਾਂ ਆਪਾਂ ਦੋਸਤ ਨੇ ਸੈਂਟਰ ਨੂੰ ਆਪਾਂ ਦੋਸਤ ਨੇ ਨੂੰ ਠੀਕ ਆ ਦੁਸ਼ਮਣ ਹੈ ਸਾਨੂੰ ਮਾਰੂਗਾ ਇਹਨਾਂ ਨੇ ਘਟਕਿਆ ਜੀ ਜਿਨ੍ਹਾਂ ਨੇ ਰਾਜ ਆ ਮਾਰਨ ਗਏ ਦੁਸ਼ਮਣ ਨੇ ਕੀ ਕੀਤਾ ਉਹ ਕਰੂਗਾ ਆਪਿਆਂ ਨੇ ਕੀ ਕੀਤਾ ਯਾਰ ਸਵਾਲ ਤਾਂ ਇਹ ਪੈਦਾ ਹੁੰਦਾ ਅੱਜ ਉਹ ਕੰਮ ਭਾਂਤ ਕਰੀ ਜਾਂਦਾ ਹੈ ਰਾਗਵਟ ਕਟੇ ਨੂੰ ਕਮੇਟੀ ਬਣਾਤੀ ਚੇਅਰਮੈਨ ਲਾ ਰਹੇ ਆ ਦਿੱਲੀ ਨੂੰ ਚੱਲੂਗਾ ਕਿੱਥੇ ਚਾਰ ਕਿਧਰ ਗਿਆ ਕੁਰਸੀ ਰਾਸਵਾ ਦੀ ਮਿਲ ਗਈ ਕਿਧਰੇ ਭਜਰੇ ਵਾਤਾਵਰਨ ਜੰਗਲ ਪਾਣੀ ਵੱਡੇ ਪ੍ਰੇਮੀ ਕਿਧਰ ਗਿਆ ਬਈ ਏਰੀਆ ਨਾਲ ਨਹੀਂ ਪਹੁੰਚ ਹੁੰਦੀ ਆ ਵੀ ਜਾਓ ਉਹ ਪੁਰਸ਼ਾਂ ਤੱਕ ਜਾ ਕਿ ਜਿਹੜੀਆਂ ਗੱਲਾਂ ਕਰਦੇ ਸੀ ਉਹ ਤੇ ਆ ਨਹੀਂ ਤੇਰਾ ਹੀ ਇੱਕ ਫਰਮਾਨ ਆ ਤੂੰ ਇੱਕ ਜੁਮਲਾ ਸੁਣਾਉਣਾ ਹੁੰਦਾ ਵੀ ਇਹ ਪਬਲਿਕ ਆ ਜੀ ਪਬਲਿਕ ਕਦੋਂ ਵਾਰਸ ਤੇ ਲੈ ਕਦੋਂ ਫਸਤੇ ਲੈ ਆਵੇ ਤੈਨੂੰ ਲੋਕਾਂ ਨੇ ਨਮੂਨਾ ਜ਼ਰੂਰ ਦਿਖਾਤਾ ਆ ਇਸ ਕਰਕੇ ਹੁਣ ਮੈਂ ਤੈਨੂੰ ਦੱਸ ਦਣਾ ਦੇਖੋ ਇੱਕ ਤਾਂ ਸਾਫ ਆ ਜਿਹੜਾ ਉੱਥੇ ਕੁਰਸੀ ਕੋਲ ਬਹਿੰਦਾ ਬਾਈ ਉਤੋਂ ਜਦੋਂ ਪਹਿਲਾਂ ਵੀ ਗਿਆ ਮੈਂ ਪਹਿਲੀ ਵਾਰੀ ਗਿਆ ਉਹ ਐਡਾ ਤਾਮਚਾ ਆ ਮਸਲੂਟ ਵੱਜਦੇ ਆ ਵੱਡਾ ਸਾਰਾ ਘਰ ਆ ਉਹਦਾ ਪਤਾ ਹੀ ਨਹੀਂ ਲੈਂਦਾ ਪੰਜਾਬ ਕਿੱਥੇ ਆਇਆ। ਉਹ ਤਾਂ ਜਿਹੜੀ ਅੰਬਾਂ ਦੀ ਧਰਤੀ ਪੂਰਾ ਹੀ ਪਈ ਜਾਵੇ ਉੱਥੇ ਐਨਾ ਹੋਰ ਕਿਸੇ ਹੋਰ ਖਜਾਗੇ ਹੁੰਦੇ ਆ। ਉੱਥੇ ਦੀ ਨਹੀਂ ਪੰਜਾਬ ਚ ਇੱਥੇ ਰਹਿੰਦਾ ਵੀ ਕਿਹੜੇ ਟੱਬਿਆਂ ਦੀ ਗੱਲ ਕਰਦੇ अपने ਲੋਕਾਂ ਲਈ ਆਪਣੇ ਪੰਜਾਬ ਦੇ ਆਪਣੇ ਖਿੱਤੇ ਲਈ ਕੁਝ ਕਰਦੇ ਆ ਹੁਣ ਤੇਰੇ ਕੋਲੇ ਮੌਕਾ ਆ ਮੌਕਾ ਗਮਾਰਾਂ ਦੀ ਪਰ ਮੈਨੂੰ ਲੱਗਦਾ ਨਹੀਂ ਉਹ ਦਿੱਲੀ ਦਾ ਦਬਾ ਚੱਕ ਸੀ ਸਾਰੀਆਂ ਗੱਲਾਂ ਬਾਤਾਂ ਤੂੰ ਦੇਖ ਰਿਹਾ ਇਹ ਕਿਹੜੇ ਪ੍ਰੋਟੋਕੋਲ ਜੋਂਦਾ ਬਾਕੀ ਖੜਾ ਸਾਹਿਬ ਸਰਕਾਰੀ ਪੰਜਾਬ ਸਰਕਾਰ ਦੀ ਪੰਜ ਗਾੜਦਾਂ ਲੱਗੀਆਂ ਉਹਦਾ ਪੀਏ ਮਹਮਦ ਜੈਦੀ ਲੱਖ ਰੁਪਿਆ ਤਨਖਾਹ ਹੁੰਦਾ ਸਰਕਾਰੀ ਖਜ਼ਾਨੇ ਚ ਆਈਪੀਸੀ ਦਾ ਮੈਂਬਰ ਬਣਾ ਕੇ ਇਹ ਇਹ ਸਰਕਾਰ ਬਦਲਾ ਲਿਆ ਰਹੀ ਸੀ ਕਹਿੰਦਾ ਜੀ 20 ਲੱਖ ਵੰਡਾ ਲਿਆ ਪੇਪਰ ਦਾ ਸਮਝ ਲੈ ਕੇ ਆਏ ਆ ਕਿੰਨੇ ਦਸ਼ਮਨ ਸਾਡੀ ਰਸ ਨੂੰ ਖੁਸ਼ੀ ਕਰਨ ਤੇ ਲੱਗਿਆ ਹੋਇਆ ਤੁਹਾਨੂੰ ਪਤਾ ਹੈ ਕਿ ਬਾਬਾ ਬੰ다 ਸਿੰਘ ਬਹਾਦਰ ਦਾ ਪ੍ਰਸਤ ਦਾਸ ਵੀ ਜਦੋਂ ਖੰਡੇ ਦੀ ਪੌੜ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਆ ਗਏ ਬਾਬਾ ਬੰ다 ਸਿੰਘ ਬਹਾਦਰ ਬਣ ਗਿਆ ਸਾਡਾ ਸਿੱਖ ਰਾਜ ਪਹਿਲਾਂ ਸਥਾਪਿਤ ਕਰਨਾ ਬਾਬਾ ਬੰ다 ਸਿੰਘ ਬਹਾਦਰ ਸੀ ਇਹ ਉਹਨੂੰ ਵੀ ਬਦਲੀ ਜਾਂਦੇ ਆ 26 ਤਰੀਕ ਨੂੰ ਅੰਮ੍ਰਿਤਸਰ ਕੱਠ ਹੋਇਆ ਕੀਰਤੀ ਭਟ ਦਾ ਸ਼ਹੀਦੀ ਦਾ ਰੂਪ ਹੋਇਆ ਪੱਟਾਂ ਦੇ ਸਵੈਏ ਆ ਕੁਰਬਾਨੀ ਦੇ ਵਿੱਚ ਪਾਣੀ ਦਰਜਾ ਗੁਰੂ ਦਾ ਸਾਹ ਦੇ ਵਿੱਚ ਪੱਟਾਂ ਦੀ ਅੰਮ੍ਰਿਤਸਰ ਚ ਇਕੱਠ ਹੁੰਦਾ ਕਿ ਬ੍ਰਾਹਮਣਾਂ ਦਾ ਪਹਿਲਾ ਸ਼ਹੀਦ ਭਾਈ ਕੀਰਤੀ ਭਟ ਹੋਇਆ ਬਣਾ ਉਹਨਾਂ ਨੂੰ ਵੀ ਲੋੜਾ ਸਾਡੇ ਵਿੱਚ ਪੰਜਾਬਣ ਸਾਡੇ ਬੰਦੇ ਲੋਟ ਆ ਬਈ ਯਾਰ ਕੋਈ ਲੱਗਦੀ ਆ ਇੱਧਰ ਪਲਾਸ ਬੀਏ ਫਸਟ ਇਅਰ ਦੀ ਸੈਕੰਡ ਸਮੈਸਟਰ ਗੁਰੂ ਗੋਬਿੰਦ ਸਿੰਘ ਦੀਆਂ ਹਰਕਤਾਂ ਸਾਹਿਬ ਦੀਆਂ ਜੰਗਾਂ ਪੰਜਵੇਂ ਪਾਤਸ਼ਾਹ ਨਵੇਂ ਪਾਤਸ਼ਾਹ ਦੀ ਸ਼ੀਧੀ ਬਾਰੇ ਰੋਕਦਾ ਕੀ ਲੈਂਦਾ ਸਾਰਾ ਮਕਾਤਾ ਲੈ ਆਏ ਬਾਰੇ ਸਾਰੇ ਬੇਦਾਂ ਦੇ ਇੱਕ ਸਾਰਾ ਉਹਦੇ ਬਾਰੇ ਤੇ ਆਸਣੇ ਸਾਨੂੰ ਕਿਤਾਬਾਂ ਚੋਂ ਵੀ ਮਾਰੀ ਜਾਂਦੇ ਆ ਸਾਡੇ ਨਾਲ ਇਤਿਹਾਸ ਨਿਸ਼ਾਨੀਆਂ ਵੀ ਮਟਾਈ ਜਾਂਦੇ ਆ ਸਾਨੂੰ ਅਜ ਨਾਲ ਕੱਢ ਵੀ ਕੀ ਜਾਂਦੇ ਆ ਸਾਡੇ ਸ਼ਹੀਦਾਂ ਦੇ ਨਾਮ हो ਬਦਲੀ ਜਾਂਦੇ ਆ ਇਹ ਸਾਡੇ ਨਾਲ ਸ਼ਾਦਸ਼ਾ ਹੋ ਰਹੀਆਂ ਜਿੰਨਾ ਇਹ ਪੁੱਗ ਜੋ ਆਪਾਂ ਨੂੰ ਪਰੇਖਾ ਹੁੰਦਾ ਵੀ ਹਾਂ ਨਵੀਂ ਇਨਕਰਾफी ਸਰਕਾਰ ਉਨਨਾ ਉਨਨਾ ਰਚੀਕ ਹੋਂ ਦਾ ਸਵਾਗਤ ਕਰੋ ਪਰ ਜਿਹੜੇ ਬੰਦੇ ਅੱਜ ਸਿਆਸਤ ਕਰਨਗੇ ਰੋਟੀ ਨਾਲ ਸਿੱਖਣਗੇ ਚਾਹੇ ਬਾਲ ਵਾਲੇ बन ਤੇ ਚਾਹੇ ਕਾਂਗਰਸੀ ਆ ਉਹ ਖੇਡ ਨਹੀਂ ਬਣਦੇ ਆ ਸਵਾਲ ਕਰਨੇ ਹੀ ਬਣਦੇ ਸ਼ੁਕਰੀਆ ਕਰਕੇ ਮੈਂ ਇਹ ਬੇਨਤੀਆਂ ਕਰਦਾ ਆਓ ਯਾਰ ਉੱਠ ਕੇ ਆਪਾਂ ਚਾਰ ਸੂਰੇ ਨਿਗਾ ਰੱਖਿਆ ਕਰਕੇ ਇਹ ਵੀ ਕੱਲਾ ਆਪਾਂ ਬਸਾ ਸਵਾਗਤ ਗੀਤਾਂ ਦੇ ਮਨਾ ਲਿਆ ਆਂ ਆਪਾਂ ਜਿਹੜੀ ਕਮੇਟੀ ਬਣੀ ਆ ਰਾ ਸਾਥ ਦੇ ਕੇ ਅੱਗੇ ਕੀ ਰੂਪਰੇ ਕਾਰਜ ਜਣੇ ਜਾਣਨ ਵਾਲੀ ਮਿੱਤਰਾਂ ਮੁੱਖ ਮੰਤਰੀ ਕੋ ਬਟੇਂਦਾ ਆਇਆ ਕੋਈ ਅੰਮ੍ਰਿਤਸਰੋਂ ਆਇਆ ਕੋ ਜਗਨਦਰੋਂ ਆਇਆ ਕੋ ਰੋਪੜ ਤੋਂ ਆਇਆ ਕੋ ਮੁਸਰੋਂ ਆਇਆ ਕੋ ਚੰਡੀਗੜ੍ਹੋਂ ਚੱਲ ਕੇ ਆਇਆ ਇੱਥੇ ਮੁੰਡਾ ਕਰਕਰ ਖੇਡੀ ਜਾਣ ਮਹਾਬਾਈ ਆਜੇ ਯਾਰਾ ਖੰਦੇ ਬਈ ਆਉਣੇ ਆ ਮਡਵਾਰ ਕੇ ਆ ਗਿਆ ਭਾਈ ਉਰੇ ਯਾਰ ਵੰਨ ਬਾਈ ਗਰਦਾਸ ਬਾਈ ਗਰਦਾਸ ਹੈ ਤੇ ਨਹੀਂ ਆਉਂਦੇ ਸਾਡੇ ਏਰੀਆ ਵਾਲੇ ਵੀਰੇ ਗਰਦਾਸ ਜੀ ਇਹਨੇ ਸੋਹਿਆ ਪਿਛੋੜੀ ਜਾਂਦਾ ਆਪਾਂ ਨੇੜੇ ਸਾਹਮਣੇ ਤੋਂ ਮੇਰਾ ਵੀਰਾ ਬਹੁਤ ਧੰਨਵਾਦ ਆਪਾਂ ਸਤਰੌਜ ਵਾਲੀ ਗੱਲ ਕਰਨੀ ਆ ਉਹ ਜਿਹੜੀ ਆਪਣੀ ਲਖਾਂ ਨਹੀਂ ਬਣਿਆ ਬੁੱਢਾ ਦਰਿਆ ਜਿਹੜਾ ਪੈਂਦਾ ਉਹ ਬਹੁਤ ਖਤਰਾ ਬਚਾਉਣਾ ਹੈ ਸਤਰੌਜ ਨੂੰ ਪਾਣੀ ਕਿਵੇਂ ਪੈਣ ਤੋਂ ਰੋਕਣਾ ਇਹਦੇ ਲਈ ਵੀ ਲੜਾਈ ਲੜਨੀ ਪੈਣੀ ਹੈ ਲੜਾਈ ਹੁਣ ਦੇਖੋ ਵਿਰੋਧੀ ਤਰਫੋਂ ਤੇ ਖਤਮ ਆਇਆ ਨਾ ਕਾਂਗਰਸੀਆ ਦਾ ਨਾ ਬਾਦਲ ਉਹਦਾ ਲੋਕਾਂ ਦੇ ਨਕਾਬ ਤੇ ਹੁਣ ਵਿਰੋਧੀ ਦਾ ਲੋਕ ਹੈ ਤੁਸੀਂ ਆਪਣੀ ਭੂਮਿਕਾ ਕਿਵੇਂ ਨਿਭਾਉਣੀ ਹੈ ਤੇ ਸੋਡੇ ਦੇ ਨਿਰਭਰ ਕਰਦਾ ਚੰਨੇ ਦੇਣਾ ਪਹਿਰਾ ਦੇਣਾ ਹਰ ਦਾਦਾ ਖਿਆਲ ਕਰ ਰਿਹਾ ਕਿੱਥੇ ਕਿੱਥੇ ਕੀ ਕਿੜਵੜਾ ਹੋ ਰਹੀਆਂ ਨੇ ਹੁਣ ਸਪਾਈਲ ਬੈਨ और 시ਦਲਵਾਰ बंद ਕਰਤੀ ਮੁਹੰਮਦ ਜ਼ਵੇਰ ਬੰਦ ਕਰਤਾ ਵਿਰਾਤਾ ਸਾਹਿਬ ਦਾ ਡੀਪੀਓ ਜੇਲ੍ਹ ਚ ਬੰਦ ਕਰਤਾ ਇਹ ਛੇੜੀ ਵੀ ਆਪਣੇ ਪੰਜਾਬ ਦੀ ਬਾਪ ਰਿਹਾ ਪੂਰੇ ਭਾਰਤ ਦਾ ਬਾਪ ਰਿਹਾ ਜਿਹੜਾ ਜਿਹੜਾ ਬੰਦਾ ਆਪਣੇ ਲੋਕਾਂ ਨੂੰ ਚਿਗਾ ਰਿਹਾ ਉਹ ਜ਼ਿਆਦਾ ਮਰਵਾਇਆ ਜਾਂਦਾ ਹੈ ਇਹ ਜਿਹੜੇ ਜਿਹੜੇ ਨੌਜਵਾਨ ਉੱਠਣਗੇ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਦੇ ਚੱਲ ਰਹੇ ਜੇ ਬੰਦੇ ਕੱਲੇ ਰਹਿਣਗੇ ਤਾਂ ਮਾਰੇ ਜਾਣਗੇ ਇਕੱਠੇ ਹੋ ਜੋਗੇ ਤਾਂ ਨਹੀਂ ਮਾਰੇ ਜਾਣਗੇ ਸਮਝ ਲਾਵੇ ਨજર ਛੇਦੀ ਸਮਝ ਲਾਵੇ ਕਿ ਯਸਨਾ ਨੀਰ ਕੀਸ ਜੀਮਾਨੇ ਚ ਕੀ ਸਾਸ਼ਾਣੇ ਪੰਜਾਬ ਨੂੰ ਲੈ ਕੇ ਸਾਡੀ ਜਵਾਨੀ ਨੂੰ ਲੈ ਕੇ ਦਾ ਸ਼ਿਕਾਰ ਫਿਰ ਖੇਡਣ ਨੂੰ ਫਿਰਦੇ ਇਹਨਾਂ ਦਾ ਧੰਨਵਾਦ ਕਰਦਾ ਲਗਾਤਾਰ ਪਿਛਲੇ ਸਾਲ ਵੀ ਅਸੀਂ ਆਏ ਸੀ ਉਦੋਂ ਤੋਂ ਲੈ ਕੇ ਹਿਲੜ ਰਹੇ ਨੇ ਬਾਈ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਆਪਾਂ ਚੱਲ ਗਏ ਧੰਨਵਾਦ ਸਾਰਿਆਂ ਦਾ ਜੈਕਾਰੇ ਛੱਡਦੇ ਇੱਕ ਦੋ ਹੁਣ ਆਪਾਂ ਬੋਲੇ ਸੁਨਹਾ ਸੁਨਹਾ ਜੀ ਧੰਨਵਾਦ ਉਰੇ भी ਬਲਾਕ ਨੇ ਆਪਣੇ ਰਾਏ ਰੱਖੇ ਆ ਸਾਡੇ ਸਾਰਿਆਂ ਲਈ ਉਹ ਕੀਮਤੀ ਆ